ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਕਵਰ ਤੇ ਮੈਂ ਹਾਂ ਤੁਹਾਡਾ ਆਪਣਾ ਸ੍ਰਿੰਦਰ ਸਿੰਘ ਜੇਕਰ ਗੱਲ ਕਰ ਲਈਏ ਪਟਿਆਲਾ ਦਿਹਾਤੀ ਤੋਂ ਆਜ਼ਾਦ ਉਮੀਦਵਾਰ ਸਰਦਾਰ ਜਸਦੀਪ ਸਿੰਘ ਨਿੱਕੂ ਜੋ ਹਾਂ ਪ੍ਰਚਾਰ ਮਹਿੰਮ ਤਹਿਤ ਅੱਜ ਪਟਿਆਲਾ ਦੇ ਤ੍ਰਿਪੜੀ ਬਾਜ਼ਾਰ ਦੇ ਵਿੱਚ ਦੋ ਟੂ ਡੋਰ ਜਾ ਕੇ ਵੋਟਾਂ ਦਾ ਪ੍ਰਚਾਰ ਕੀਤਾ ਗਿਆ ਉਹਨਾਂ ਵੱਲੋਂ ਵੋਟਰਾਂ ਅਤੇ ਸਪੋਰਟਰਾਂ ਤੋਂ ਦੇ ਵਿੱਚ ਤੁਸੀਂ ਖੜੇ ਹੋ ਕੀ ਕਹਿਣਾ ਚਾਹੁੰਦੇ ਹੋ ਕਾਕਾ ਹੱਕ ਵਿੱਚ ਖੜੇ ਆਂ ਜੀ ਇਹਨਾਂ ਨੂੰ ਜਿੱਤਾਵਾਂਗੇ ਮੈਂ ਜੀ ਪੁਲਿਸ ਨੌਟ ਮਾ ਆਉਂਦਾ ਇਹ ਮਿਸਨ ਡਿੱਪੇਗਾ ਬਈ ਤੇ ਲਾਉਣੀ ਏ ਆਟੋ ਉੱਤੇ ਲਾਉਣੀ ਏ اپنی ووٹ ਨਾਲ پوری سپورٹ ਜਿੰਨੇ ਵੀ ਆਪਣੇ ਮੱਲੇ ਜਾਂ ਸਾਰੇ ਨੂੰ ਤੇ ਜਿਆਦਾ ਜਿਹੜਾ ਵੀ ਆ ਕੇ ਪੀਵਾਂਗੇ ਅੱਜ ਫਤਰ ਨੂੰ ਬੇਨਤੀ ਕਰਨ ਆਇਆ ਅੰਕਲ ਜਿੰਨੇ ਵੀ ਹੈ ਜਿੰਨੇ ਵੀ ਆਪਣੇ ਵੋਟਰ ਸਪੋਰਟ ਸਾਰਿਆਂ ਨੂੰ ਲੈਕਿਨ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਪਤਾ ਹੀ ਯਾਦੋ ਮੀਟ ਸਪੋਰਟ ਰਿਕਸ਼ਾ ਕੋਲ ਜੀ ਭਾਈ ਪੂਰੀ ਸਪੋਰਟ ਦੇਣੀ ਹੈ ਤੇ ਸਾਰਿਆਂ ਨੂੰ ਕਹਣਾ ਵੋਟ ਦੇ ਦੇਣੀ ਹੈ ਨਾਲ ਹਾਂਜੀ ਪਰਨਾ ਵੀ ਗ੍ਰੀਟ ਜਰੂਰੀ ਠੀਕ ਹੈ ਜਰੂਰ ਥੈਂਕ ਯੂ ਥੈਂਕ ਯੂ ਇਹ ਮਾਰਨਾ ਨਹੀਂ ਕੋਈ ਗੱਲ ਨਹੀਂ ਆਓ ਹੈਲੋ ਸੁਭਾਸ਼ ਸਿੰਘ ਸਿੰਗ ਦੇਖੋ ਸਾਡੀਆਂ ਨੂੰ ਇਹ ਪਬਲਿਕ ਸੜਕਾਂ ਤੇ ਹੁਣ ਚੱਲ ਰਿਹਾ ਹੈ ਬਹੁਤ ਪਿਆਰ ਮਿਲ ਰਿਹਾ ਦੇਖੋ ਜੀ ਹਰੇਕ ਪਾਰਟੀ ਜੋ ਚੋਣ ਲਾਏਗੀ ਸਾਰੇ ਸਾਰੇ ਬਹੁਤ ਸਟਰੋਂਗ ਹੋਗੇ ਪਰ ਆਪਾਂ ਆਪਣੇ ਮੁੱਦਿਆਂ ਤੇ ਲੜਾਈ ਕਰ ਰਹੇ ਹਾਂਗੇ ਕਿ ਸਾਡਾ ਮੁੱਦਾ ਹੈਗਾ ਰੋਜ਼ਗਾਰੀ ਦਾ ਜੀ ਅਸੀਂ ਚਾਹੁੰਦੇ ਹਾਂ ਰੋਜ਼ਗਾਰੀ ਆਏ ਹੋਣ ਸਾਨੂੰ ਬਹੁਤ ਪਿਆਰ ਮਿਲ ਰਿਹਾ ਹੈ ਸਾਡੇ ਭੈਣਾਂ ਨਾਲ ਜੁੜਨੇ ਹੈਗੇ ਪਰ ਹੁਣ ਤਾਂ 20 ਤਰੀਕ ਨੂੰ ਦੇਖਾਂਗੇ ਜੀ ਸਾਡੇ ਚੋਲਨ ਜਨ ਆਟੋ ਰਿਕਸ਼ਾ ਦੇ ਉੱਪਰ ਬਹੁਤ ਲੋਕਾਂ ਨੇ ਬੈਠਣ ਦਬਾਣਾ ਹੈ ਸਾਰੀ ਆਲੋ ਜਰਨਾ ਆਲੋ ਜਰਨਾ ਕਿਤਾ ਜਾਰਾ ਤ੍ਰਿਪੜੀ ਲਾ ਕੇ ਕਿਦਾਂ ਦਾ ਪ੍ਰੋਸਪੈਕਟ ਦਿਖ ਰਿਹਾ ਲੋਕਾਂ ਨੂੰ ਦੇਖੋ ਆ ਜਿਹੜਾ ਅਸੀਂ ਡੋਰ ਟੂ ਡੋਰ ਆ ਜਾ ਕੇ ਅਸੀਂ ਕੈਂਪੇਨ ਕਰ ਰਹੇ ਆ ਸਾਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਤ੍ਰਿਪੜੀ ਦੇ ਜਿਹੜੇ ਯੂਥ ਹੈਗਾ ਉਹ ਸਾਰਾ ਸਾਡੇ ਨਾਲ ਤੁਰ ਰਿਹਾ ਹੈਗਾ ਤੇ ਜਿਹੜੇ ਬੌਲਪੁਰੀਆ ਬਰਾਦਰੀ ਉਹ ਸਾਰੀ ਸਾਨੂੰ ਵਿਸ਼ਵਾਸ ਦਿਵਾ ਰਹੀ ਹੈ ਇਸ ਵਾਰੀ ईमानदार ਲੋਕਾਂ ਨਾਲ ਆਪਣੀ ਸੋਚ ਰੱਖਣਗੇ ਜਿਹੜੇ ਟਰਪੜੀ ਇਲਾਕਾ ਕਹਿੰਦਾ ਇਹ ਕਹਿੰਦਾ ਬਹੁਤ ਕੋਈ ਲਾਭ ਨਹੀਂ ਤੇ ਸਾਡੇ ਕਾਂਗਰਸੀ ਨਾਲ ਜੁੜਿਆ ਪਿਆ ਕੀ ਕਹਿੰਦਾ ਚੋਗੇ ਬਦਲਾਵ ਮਿਲਣਾ ਲੋਕਾਂ ਨੂੰ ਦੇਖ ਕੇ ਦੇਖੋ ਜਦ ਕੰਮ ਹੀ ਕੋਈ ਹੋਇਆ ਨਹੀਂ ਤੇ ਆਪਣੇ ਆਪ ਲੋਕਾਂ ਨੇ ਬਦਲਾਵ ਲਾਣਨਾ ਹੈ ਜਰ ਵੱਡੇ ਵੱਡੇ ਆਪਾਂ ਹਜੇ ਤੱਕ ਆਪਣੇ ਲੋਕਾਂ ਨੂੰ ਬੇਸਿਕ ਜੋ ਸਹੂਲਤਾਂ ਨੇ ਉਹ ਦੇ ਨਹੀਂ ਸਕੇ ਆਪਾਂ ਟਾਈਲਾਂ ਦੀ ਲਾ ਕੇ ਆਪਾਂ ਵਿਕਾਸ ਦੀ ਗੱਲ ਕਰਦੇ ਹਾਂ हल्के ਸਾਹਮਣੇ ਕੋਈ ਦੇਖੋ ਵਿਕਾਸ ਸਭ ਤੋਂ ਵੱਡਾ ਸਾਡੇ ਜੋ ਹਲਕੇ ਵਿੱਚ ਹੈ ਸਿਹਤ ਸਹੂਲਤਾਂ ਨਾ ਮਾਨਤਰ ਵਰਗੀਆਂ ਨੇ ਚਾਹੇ ਆਪਾਂ ਸ਼ਹਿਰ ਦੀ ਗੱਲ ਕਰੀਏ ਚਾਹੇ ਪਿੰਡਾਂ ਦੀ ਗੱਲ ਕਰੀਏ ਸਾਡੇ ਬੱਚਿਆਂ ਦੇ ਜਿਹੜੇ ਸਿੱਖਿਆ ਦੇ ਸਕੂਲ ਵੀ ਨੇ ਉਹ ਵੀ ਅਪਗ੍ਰੇਡ ਕਰਨ ਦੀ ਲੋੜ ਹੈ ਤੇ ਸਭ देखो ये भी 20 तारीख ਨੂੰ ਸਮਾਂ ਦੱਸੂਗਾ ਲੋਕ वोट ਜਿੱਧਰ ਵੋਟ પાਕੇ ਉਹੀ कि ਕਿ ਕਿਸ ਨੂੰ ਜੇਤੂ ਆਰ ਨੇ ਲੋਕਰ ਹਾਂ ਇਹਨਾਂ ਨੂੰ ਪੂਰਾ ਜੋਰ ਲਾ ਕੇ ਜਿਚਾਵਾਗੇ ਜੀ ਜਿੰਨਾ ਸਾਡਾ ਜੋਰ ਅਕਸਰ ਦਾ ਮੈਕਸਿਮ ਜੀ ਠੀਕ ਹੈ ਸਾਡੇ ਕਰਦੀ 80 85 ਵੋਟਾਂ ਸਾਰੇ ਟੋਲੀ ਇਹਨਾਂ ਨੂੰ ਬੋਪਾ ਜੀ ਇਹ ਮੈਂ ਦਾਵਾ ਕਰਦਾ ਤੁਹਾਨੂੰ 100% ਜੀ ਜਿਸ ਤਰ੍ਹਾਂ ਡੋਰ ਟੂ ਡੋਰ ਦੁਕਾਨਾਂ ਤੋਂ ਮਤਲਬ ਅੱਜ ਤ੍ਰਿਪਰੀ ਟਾਊਨ ਪਟਿਆਲਾ ਤੋਂ ਲੈ ਕੇ ਟੈਂਕੂ ਤੱਕ ਕੋਲੀ ਸਵਿਚਟਾ ਗਏ ਨੇ ਸਰ ਹਾਂਜੀ ਹਾਂਜੀ ਅਜ ਦੇਵ ਜੀ ਹਾਂਜੀ ਸੋ ਲੱਗਦਾ ਤੁਹਾਨੂੰ ਪੂਰਾ ਸਮਰਥਨ ਇਹਨਾਂ ਨੂੰ ਹੋਏਗਾ ਬਿਲਕੁਲ ਬਿਲਕੁਲ ਬਿਲਕੁਲ ਮਿਲੇਗਾ ਬਿਲਕੁਲ ਮਿਲੇਗਾ 100% ਮਤਲਬ ਹੀ ਮੇਰੀ ਵੀ ਹੋਣੀ ਪਹਿਲਾ ਹੁੰਦਾ जिने अपने बंदे था था जी जी सारे ਤੁਹਾਡੇ ਨਾਲ ਹੈ ਯੂਥ ਆਰਗੇਨਾਈਜੇਸ਼ਨ ਤੁਹਾਡੇ ਨਾਲ ਹੈ ਬਾਕੀ ਸਾਡੀ ਬਰਾਦਰੀ ਸਾਰੇ ਬੰਦੇ ਤੁਹਾਡੇ ਨਾਮ ਨੇ ਜੀ ਠੀਕ ਹੈ ਨਹੀਂ ਜੀ ਹੋਰ ਆ ਯੰਗ ਮੁੰਡੇ ਸਾਰੇ ਤੁਹਾਡੇ ਨਾਮ ਨੇ ਉਹ ਕਾਕਾ ਰਣਜੀਤ ਦੇ ਪਰਿਵਾਰ ਨੇ ਬੜੀ ਚੰਗੀ ਲੱਗਦਾ ਸੀਗਾ ਮੈਨੂੰ ਨਾ ਪਤਾ ਸਿਰਾ ਸਿੰਘ ਬੜੇ ਮਸ਼ਹੂਰ ਸੀ ਉਹ ਨਾਬੇ ਸਪਲਾਈ ਮਿਨਿਸਟਰ ਵੀ ਰਹੇ ਨੇ ਜੀ ਮੈਂ ਤਾਂ ਬਹੁਤ ਪੁਰਾਣਾ ਜਾਣਦਾ ਇਹਨਾਂ ਪਰਿਵਾਰ ਨੂੰ ਨਾਬੇ ਤੋਂ ਹਾਂਜੀ ਠੀਕ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਖਬਰ ਤੇ ਮੈਂ ਤੁਹਾਡਾ ਆਪਣਾ ਸ੍ਰਿੰਦਰ ਸਿੰਘ ਜੇਕਰ गल कर ਲਈਏ ਪਟਿਆਲਾ ਦਿਹਾਤੀ ਤੋਂ ਆਜ਼ਾਦ ਉਮੀਦਵਾਰ ਜਸਦੀਪ ਸਿੰਘ ਨਿੱਕੂ ਜੀ ਜੋ ਪਟਿਆਲਾ ਦੇ ਵਿੱਚ ਤ੍ਰਿਪਲੀ ਟਾਊਨ ਦੇ ਵਿੱਚ ਡੋਰ ਟੂ ਡੋਰ ਦੇ ਵਿੱਚ ਜੋ ਇਹਨਾਂ ਨੂੰ ਮਾਰਕੀਟ ਵੱਲੋਂ ਸਮਰਥਨ ਮਿਲਿਆ ਉਹਦੇ ਸदर्भ ਦੇ ਵਿੱਚ ਗੱਲ ਕਰਾਂਗੇ ਜੋ ਮਾਰਕੀਟ ਦੇ ਨਾਲ ਵੀ ਨੇ ਸਰ ਉਹ ਵਧੀਆ ਨੇਚਾ ਨੇ ਸਾਡੇ ਪਰਾਨੇ ਜੀ ਕਾਕਾ ਰਣਜੀਤ ਦੇ ਭਾਈ ਜੀ ਸਾਹਿਬ ਨੇ ਜੀ ਕਾਕਾ ਰਣਜੀਤ ਸਿੰਘ ਨੱਬਾ ਦੇ ਛੋਟੇ ਪਰਾਨੇ ਨੇ ਨਾ ਤੁਸੀਂ ਹਾਂ ਜੀ ਹਾਂ ਹਾਂ ਉਹਨਾਂ ਨੂੰ ਬਹੁਤ ਚੰਗੀ ਨਾਲ ਜਾਣਦਾ ਜੀ ਬਹੁਤ ਵਧੀਆ ਪਰਿਵਾਰ ਸਾਰੇ ਬਾਲਪੋਰੀ ਬਰਾਦਰੀ ਦਾ ਸਾਰੇ ਜਿਹੜੇ ਬਾਲਪੋਰੀ ਯੂਥ ਜਿਹੜੇ ਸਾਰੇ ਹੈਗੇ ਮੇਰੇ ਨਾਲ ਲੱਗੇ ਨੇ ਇਹਨਾਂ ਨੇ ਬੜੇ ਲੰਬੇ ਸਮੇਂ ਤੋਂ ਅਸੀਂ ਲੱਗੇ ਹੋਏ ਆ ਕੰਮ ਇਕੱਠੇ ਕੀਤਾ ਹੈਗਾ ਜੀ ਜੀ ਤੇ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਹੈਗਾ ਸਾਡੇ ਪਰਿਵਾਰ ਤੇ ਵਿਸ਼ਵਾਸ ਦਵਾਇਆ ਜੋ ਸਾਡੇ ਪਰਾਣੇ ਅਸੀਂ ਲੋਕਾਂ ਲਈ ਇਹ ਲੋਕ ਵਿਪਲਾ ਪਲੇ ਲਈ ਕੰਮ ਕੀਤੇ ਨੇ ਤੇ ਉਹਨਾਂ ਦੇ ਇਹਨਾਂ ਨੂੰ ਵਿਸ਼ਵਾਸ ਹੈ ਕਿ ਅਗਰ ਇੱਕ ਮੌਕਾ ਸਾਨੂੰ ਮਿਲਣਾ ਚਾਹੀਦਾ ਹੈ ਕਿ देखो ਮੈਨੂੰ ਦਾ ਕੱਲਾ ਹਜੇ ਤੱਕ ਤਾਂ ਇੱਕੋ पता ਇਨਸੀਡੈਂਟ ਪਤਾ ਲੱਗਿਆ ਗੁੰਡਾਗਰਦੀ ਦਾ ਉਹ आम आदमी पार्टी ਪਾਰਟੀ ਦੇ ਕੈਂਡੀਡੇਟ ਦਾ ने जाके विकास नगर ਨੇ ਜਾ शायद कोई राशन ਜਿੱਥੇ ਸ਼ਾਇਦ जा रहा ਵੰਡਿਆ ਜਾ ਰਿਹਾ ਸੀਗਾ ਉਹ ਉਹਨਾਂ ਨੇ ਉਸ ਦਾ ਰਜਿਸਟਰ ਵੀ ਪਾੜਤਾ ਤੇ ਉਹਨਾਂ ਦੇ ਸ਼ਾਇਦ ਮੈਨੂੰ ਲੱਗਦਾ ਪਰਚਾ ਵੀ ਦਰਜ ਹੋ ਚੁੱਕਿਆ ਤੇ ਬਾਕੀ ਦੇਖੋ अगर ਤਾਂ ਜੇ ਅਪਾ ਲੋਕਾਂ ਦੇ ਕੰਮ ਕਰਾਂਗੇ ਲੋਕਾਂ कम ਭਲੇ तो लोग ਕੰਮ अपने ਤੇ ਲੋਕ ਤੁਹਾਡੇ ਆਪਣੇ ਵੋਟ ਪਾਣਗੇ ਆ ਗੁੰਡਾਗਰਦੀ ਨਾਲ सरदार ਨਹੀਂ की ਸੋ ਸਰਦਾਰ ਸਾਹਿਬ ਕੀ ਕਹੋਗੇ ਜਦੀਪ ਜੀ ਜੋ ਤੁਹਾਡੇ ਜਿੱਤਣ ਤੋਂ ਬਾਅਦ 20 ਤਰੀਕ ਤੋਂ 10 ਤਰੀਕ ਮਾਰਚ ਨੂੰ ਜੋ ਰਿਜ਼ਲਟ ਆਏਗਾ ਉਸ ਦੇ ਦਰਮਿਆਨ ਸਰਪ ਦੇ ਵਿੱਚ ਆਪ ਜੀ ਦੇ ਪੰਜ ਏਜੰਡੇ ਉਹ ਕਿਸ ਤਰ੍ਹਾਂ ਦੇ ਹੋਣਗੇ ਇੱਕ ਪੰਜ ਦੇਖੋ ਸਾਡੇ ਹਲਕੇ ਵਿੱਚ ਜੋ ਸਭ ਤੋਂ ਵੱਡੀ ਲੋੜ ਹੈ ਇੱਕ ਤਾਂ ਹੈਗੀ ਜਿਹੜੀ ਸੋ ਸਭ ਤੋਂ ਪਹਿਲਾਂ ਸਾਡਾ ਉਹ ਵੱਡਾ ਬਹੁਤ ਵੱਡਾ ਅਜੰਡਾ ਹੈਗਾ ਸ਼ਹਿਰ ਵਾਸਤੇ ਵੀ ਤੇ ਪਿੰਡਾਂ ਵਾਸਤੇ ਵੀ ਇੱਕ ਸਾਡਾ ਜਿਹੜਾ ਤ੍ਰਿਪੜੀ ਬਾਜ਼ਾਰ ਹੈ ਜੋ ਸਾਡੇ ਹਲਕੇ ਦਾ ਇੱਕ ਸਭ ਤੋਂ ਅਹਿਮ ਬਾਜ਼ਾਰ ਹੈ ਇੱਥੇ ਸਾਨੂੰ ਇੱਕ ਪਾਰਕਿੰਗ ਦੀ ਬੜੀ ਪ੍ਰੋਬਲਮ ਹੈ ਇਸ ਦਾ ਸਾਨੂੰ ਕੋਈ ਨਾ ਕੋਈ ਹੱਲ ਕਰਨਾ ਪਊਗਾ ਜਿਹੜੇ बच्चा ने साड़े ਪੜ੍ਹ ਲਿਖ बच्चे ਬੱਚੇ ਬੇਰੋਜ਼ਗਾਰ ਫਿਰਦੇ ਨੇ ਉਹਨਾਂ ना ਸਾਨੂੰ ਕੋਈ ਨਾ ਕੋਈ ਇੱਥੇ ਕਾਰਖਾਨੇ ਲਿਆਣੇ ਪੈਣੇ ਆ ਤਾਂ ਕਿ ਅਸੀਂ ਉਹਨਾਂ ਨੂੰ ਰੋਜ਼ਗਾਰ ਦੇ ਸਕੀਏ ਤੇ ਇੱਕ ਜ਼ਰੂਰ ਮੈਂ ਤੁਹਾਡੇ ਰਾਈ ਕਹਿਣਾ ਚਾਹਨਾ ਇੱਕ ਬਾਕੀ ਸੂਬਿਆਂ ਵਿੱਚ ਅ ਇੱਕ ਕੋਟਾ ਸਿਸਟਮ ਚੱਲ ਰਿਹਾ ਹੈ ਜੀ ਜੀ ਤੇ ਮੇਰੇ ਮੇਰੀ ਸੋਚ ਹੈ ਕਿ ਜਿਹੜੇ ਸਾਡੇ ਬੱਚੇ ਪੜ੍ਹ ਲਿਖ ਕੇ ਘਰੇ ਬੈਠੇ ਨੇ ਤੇ ਸਾਡੇ ਪੰਜਾਬ ਵਿੱਚ ਵੀ ਕੋਟਾ ਖਟੋਖੜ 50% ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਸੋ ਇਸ ਦਰਬ ਦੇ ਵਿੱਚ ਸਾਡੇ ਨਾਲ ਵੋਟਰਾਂ ਔਰ ਸਪੋਰਟਰਾਂ ਨਾਲ ਵੀ ਗੱਲ ਹੋਈ ਸੋ ਤ੍ਰਿਪੜੀ ਟਾਊਨ ਦੇ ਵਿੱਚ ਜੋ भाई साहब है, जो दा जो पर हो रहा है, है। आ, ने ਸਾਡੇ ਨਾਲ ਇਹਨਾਂ ਨਾਲ ਗੱਲਬਾਤ ਕਰਾਂਗੇ ਸਰ ਕੀ ਕਹੋਗੇ ਜੋ ਜਸਦੀਪ ਸਿੰਘ ਨਿਕੁੰਜੀ ਦਾ ਅੱਜ ਚੋਣ ਪ੍ਰਚਾਰ ਹੋ ਰਿਹਾ ਹੈ ਤ੍ਰਿਪੜੀ ਦੇ ਵਿੱਚ ਇਹਦੇ ਇਸ ਦਰਬ ਦੇ ਵਿੱਚ ਕੀ ਹੋਇਆ ਤ੍ਰਿਪੜੀ ਦੇ ਵਿੱਚੋਂ ਬਾਵਲਪੁਰ ਸਾਡੀ ਬਾਵਲਪੁਰੀ ਬਰਾਦਰੀ ਨੇ ਅੱਜ ਬਹੁਤ ਹੀ ਇਹਨਾਂ ਦਾ ਮਾਣ ਸਤਿਕਾਰ ਕਰਦੇ ਹੋਏ ਬਹੁਤ ਹੀ ਦਿਲੋਂ ਆਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਇਹਨਾਂ ਨੂੰ ਤ੍ਰਿਪੜੀ ਦੇ ਵਿੱਚੋਂ ਬਹੁਤ ਹੀ ਭਾਰੀ ਵੋਟਾਂ ਦੇ ਨਾਲ ਜਿਤਾ ਕੇ ਭੇਜਾਂਗੇ ਮੈਨੂੰ ਵੀ ਆਪਣੀ ਬਾਵਲਪੁਰੀ ਬਰਾਦਰੀ ਤੇ ਬਹੁਤ ਸੋ ਸੁਣਨ ਦੇ ਵਿੱਚ ਸਾਰੇ ਇਹ ਵੀ ਆਇਆ ਵੀ ਜੋ ਆਪਜੀ ਦੇ ਬਾਲਪੁਰੇ ਬਰਾਦਰੀ इस ਵਿੱਚ ਉਹ ਜ਼ਿਆਦਾਤਰ ਕਾਂਗਰਸ ਨੂੰ ਵੋਟ ਪਉਂਦੀ ਸੀਗੀ ਇਹ ਵੀ ਸੁਣਨ ਚ ਆਇਆ ਇਸ ਵਾਰ ਕਿਆ ਹੈ ਕਿ ਸਾਰੇ ਪਾਰਟੀਆਂ ਤੋਂ ਬਾਲਪੁਰੇ ਬਰਾਦਰੀ ਦਾ ਮੋਹ ਭੰਗ ਹੋਇਆ ਵੈ ਇਸ ਵਾਰ ਵੋਟ ਵੰਡੇਗੀ ਬਹੁਤ ਹੀ ਭਾਰੀ ਮਤਾਂ ਦੇ